ਦਰਸ ਅੱਲਾ ਦਾ ਉਸ ਵੇਲੇ ਹੋ ਜਾਣਾ ਜਾ ਕੇ ਜੱਦ ਸਹਿਬਾਂ ਨੂੰ ਮੈਂ ਸੀਨੇ ਨਾਲ ਲਾਇਆ ਪੱਕੀ ਹਵਾ ਦੇ ਨਾਲ ਕਰਾਂ ਤੇ ਦੁਆ ਚ ਗੱਲਾਂ ਨਹੀਂ ਜੱਤੀ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਸਾਡਾ Ka